ਵੈਗੁਰ ਜੀ का ਖਾਲਸਾ ਵੈਗੁਰ ਜੀ ਸਾਤੇ ਪਿੰਡ ਭਾਈ ਬਖਤੌਰ ਵਿਖੇ ਲੱਖਾ ਸਿੰਘ ਸਿਧਾਣਾ ਨੂੰ ਲੱਡੂਆਂ ਦੇ ਨਾਲ ਤੋਲਿਆ ਜਾਣਾ ਤੇ ਸੰਗਤ ਬਹੁਤ ਟਾਈਮ ਦੀ ਵੇਟ ਕਰ ਰਹੀ ਸੀ ਤੇ ਪਿੰਡ ਮੈਸਰ ਖਾਨਾ ਵਿਖੇ ਭਾਈ ਲੱਖਾ ਸਿੰਘ ਸਿਧਾਣਾ ਨੂੰ ਲੱਡੂਆਂ ਨਾਲ ਤੋਲਿਆ ਜਾ ਰਿਹਾ ਹੈ ਸੋ ਦੇਖ ਸਕਦੇ ਹੋ ਵੀਡੀਓ ਜੂਨਾ ਕੋਲ ਨਰੋ ਇਹਨੂੰ 24 ਕਰੀ ਹਾਂਜੀ ਹਾਂ ਮਗਨ ਹਾਂ ਹਾਂ ਕਿਵੇਂ ਪਿੰਡ ਮੈਸਰ ਖਾਨਾ ਵੇਖੇ ਲੱਖਾ ਸਿੰਘ ਸਿਧਾਨਾ ਨੂੰ ਲੱਡੂਆਂ ਦੇ है ਤੋਲਿਆ ਜਾ ਰਿਹਾ ਇਥੋਂ ਦੀ ਸਮੁੱਚੀ ਟੀਮ ਦਾ ਸਮੁੱਚੀ ਲੱਖਾ ਦਾ ਟੀਮ ਵੱਲੋਂ ਬਹੁਤ-ਬਹੁਤ ਧੰਨਵਾਦ ਸਾਡੀਆਂ ਮਾਵਾ ਭੈਣਾ ਤੇ ਸਮੁੱਚਾ ਬੇਬੇ ਆਜੋ ਮੈਸਟਰ ਖਾਨਾ ਪਿੰਡ ਦੇ ਲੋਕ ਤੇ ਸਮੁੱਚੀ ਸੰਗਤ ਵੱਲੋਂ ਲੱਡੂਆਂ ਨਾਲ ਤੋਲਿਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਨਗਰ ਮੈਸਲ ਖਾਨਾ ਦਾ ਬਹੁਤ ਵੱਡਾ ਸਹਿਯੋਗ है भाई लखा ਸਿੰਘ ਸੁਧਾਨਾ जो ਜੋ ਲਟੂਆਂ ਦੇ ਨਾਲ जा रहा है ਸਮੁੱਚੇ ਨੌਜਵਾਨ ਵੀਰ खड़े ਹੈਗੇ ਤੇ ਸਮੁੱਚੀਆਂ ਸਾਡੀਆਂ ਮਾਮਾ ਖੜੀਆਂ ਨੇ ਇਹ ਪਿੰਡ ਆਪਣਾ ਸਾਰਾ ਸਾਰਾ ਇਹਨਾਂ ਦਾ ਕੋਈ ਦਾ ਮੈਸਰ ਖਾਨਾ ਦੀ ਸਮੁੱਚੀ ਟੀਮ ਹੈ ਆਜੋ ਆਜੋ ਬੇਬੇ ਆਜੋ ਗਾਂਟ ਆਪਾ ਹੋ ਜਾਂਦੇ ਹੁਣ ਬੈਠ ਜਾਏ ਤੱਕੜਦੇ ਬੈਠ ਜਾ ਬੈਠ ਰੋਪਾ ਰੋਪਾ ਲਾ ਤੱਕੜਦੇ ਬਾਲ ਰੋਪਾ ਬਈ ਲਾ ਰੋਪਾ ਨਗਰ ਮੈਸਰਖਾਨਾ ਵਿਖੇ ਅੱਜ ਲੱਡੂਆਂ ਨਾਲ ਬਾਈ ਲੱਖਾ ਸਿਧਾਨਾ ਨੂੰ ਤੋਲਿਆ ਜਾ ਰਿਹਾ ਸਮੁੱਚੀਆਂ ਮਾਵਾ ਪੈਣਾ ਤੇ ਨੌਜਵਾਨ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਬਜ਼ੁਰਗਾਂ ਦਾ ਮੈਸਰਖਾਨਾ ਤੋਂ ਬਹੁਤ ਜ਼ਿਆਦਾ ਪਿਆਰ ਸਤਿਕਾਰ ਮਿਲ ਰਿਹਾ ਹੈ ਸਮੁੱਚਾ ਨਗਰ ਲੱਖਾ ਸਿੰਘ ਸਿਧਾਨਾ ਦੇ ਨਾਲ ਡਟ ਕੇ ਖੜਾ ਤੇ ਪੂਰੀ ਸਪੋਰਟ ਕਰ ਰਿਹਾ ਹੈ ਨਗਰ ਮੈਸਰਖਾਨਿਆਂ ਦੇ ਵਿੱਚ ਅੱਜ ਤਿੰਨ ਪ੍ਰੋਗਰਾਮ ਨੇ ਦੋ ਥਾਂ ਤੇ ਲੱਡੂਆਂ ਨਾਲ ਤੋਲਿਆ ਜਾਣਾ ਤੇ ਇੱਕ ਜਾਣਾ ਆਪਣੇ ਖੰਡਾ ਚੌਂਦੇ ਵਿੱਚ ਆਪਣੇ ਨਾਲ ਹੀ ਜਾਣਗੇ ਸਾਰੇ ਅੱਛਾ ਆਓ ਆਲ ਫਰਾਗ ਕਰਨਾ ਉੱਥੇ ਬਾਈ ਸਾਹਿਬਾਂ ਦਾ ਪਿਆਓ ਇਹ ਸਾਡੀਆਂ ਮਾਮਾ ਦਾ ਬਹੁਤ ਪਿਆਰ ਸਤਿਕਾਰ ਹੈ ਚਲੋ ਚਾਰ ਗੱਲਾਂ ਦੱਸੂਗਾ ਜਾਨਾ ਦੱਸਣਗੇ ਦੱਸਣਗੇ ਦੱਸਣਗੇ ਚਾਹ ਬਣੀ ਭਾਈ ਕਰਵਾ ਦੋ ਬਾਈ ਕਰਵਾ ਦੇ ਬਾਈ ਕਰਵਾ ਦੇ ਲੈ ਵੀ ਮੱਲ ਆਪ ਕਰਾਉ ਮੂੰਹ ਮਠਾ ਬਾਈ ਦਾ ਆ ਬਹੁਤ ਪਿਆਰ ਸਤਿਕਾਰ ਦਿੱਤਾ ਜਾ ਰਿਹਾ ਮੈਸਰ ਖਾਨਾ ਦੇ ਵਿੱਚ ਅੱਜ ਤਿੰਨ ਪ੍ਰੋਗਰਾਮ ਨੇ ਆਹੋ ਠੀਕ ਆ ਇਹ ਨੰਬਰ ਬਹੁਤ-ਬਹੁਤ ਸ਼ੁਕਰੀਆ ਸਾਰੇ ਪਰਵਾਨ ਦਾ ਬਾਈ ਉਸ ਮਦਰ ਸਾਹਿਬ ਤੁਹਾਨੂੰ ਬਚਾ ਲਿਓ ਲੈ ਬਈ ਬੈਠ ਜਾਓ ਬਈ ਸਾਰੇ ਜਣੇ ਬੈਠ ਜਾਓ ਦੋ ਬੰਦੇ ਜਾ ਰਹੇ ਨੇ ਸਾਡੀ ਮਾਂ ਨੂੰ